ਤਨ ਤਨ ਬਾਬਾ ਨਾਨਕੁ ਬਾਣ ਮੇਰਾ ਪਾਤਸ਼ਾਹ ਤਨ ਤਨ ਬਾਬਾ ਨਾਨਕੁ ਗਲੀ ਗਲੀ ਵਟਦਾ ਗਿਆਨ ਤੇਰਾ ਪਾਤਸ਼ਾਹ ਗਲੀ ਗਲੀ ਵਟਦਾ ਗਿਆਨ ਮੇਰਾ ਪਾਤਸ਼ਾਹ ਗਲੀ ਗਲੀ ਵਟਦਾ ਗਿਆਨ ਮੇਰਾ ਪਾਤਸ਼ਾਹ ਗਲੀ ਗਲੀ ਵਟਦਾ ਤੰਤਨ ਬਾਬਾ ਲਾਲੇ ਮਹਾਨ ਮੇਰਾ ਬਾਦਸ਼ਾਹ ਤੰਤਨ ਬਾਬਾ ਮੇਰਾ ਬਾਦਸ਼ਾਹ ਤੰਤਨ ਬਾਬਾ ਲਾਲੇ ਜੀ ਮਹਾਨ ਮੇਰਾ ਬਾਦਸ਼ਾਹ ਤੰਤਨ ਬਾਬਾ ਜਾਰੀ ਦੀ ਜਮਾਨਤ ਨੂੰ ਬਨੂ ਕੀ ਫਿਕਰ ਪਈ ਪੁਜਾਰੀ ਦੀ ਜਮਾਨਤ ਨੂੰ ਬਾਦੁਰ ਤੂੰ ਸਿੱਧਾ ਆਖੇ ਜ਼ਬਰ ਹੈ ਬਾਦਸ਼ਾਹ ਤੂੰ ਬਾਦੁਰ ਨੂੰ ਸਿੱਧਾ ਆਖੇ ਜ਼ਬਰ ਹੈ ਬਾਦਸ਼ਾਹ ਤੂੰ ਲਾ ਕੇ ਸਮਾਦੀਆ ਨਾ ਕਹਿਤਾ ਸਦੇ ਰਾਤ ने बज लो जुबान मेरा बादशाह तन का वाला न भू महान मेरा बादशाह हम तन का बादशाह ਸੁਭਾਨ ਮੇਰਾ ਬਾਦਸ਼ਾਹ ਬਲੀ ਗਲੀ ਵਟਨ ਹੈ ਗਿਆਨ ਮੇਰਾ ਬਾਦਸ਼ਾਹ ਜੀਆ ਬਾਪੇ ਰਦਾ ਗਿਆਨ ਮੇਰਾ ਬਾਦਸ਼ਾਹ ਤੱਕ ਤੱਕ mana mana hota gali gali vattda gyan mera paap sha gali gali vattda gyan mera ਤਨ ਬਾਬਾ ਨਾਨ ਮਹਾਨ ਮੇਰਾ ਬਾਪ ਸਾ ਤਨ ਬਾਬਾ ਨਾਨ ਮਹਾਨ ਮੇਰਾ ਬਾਪ ਸਾ ਤਨ ਬਾਬਾ ਨਾਨ ਮਹਾਨ ਮੇਰਾ ਬਾਪ ਸਾ ਤਨ ਤਨ ਬਾਬਾ ਨਾਨ ਜੇ ਪੈਰੋ ਜੇ ਸੱਚਮੁੱਚ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦੇ ਆ ਜਿੱਥੇ-ਜਿੱਥੇ ਵੀ ਕੋਈ ਬੈਠਾ ਆਪਣੇ ਅੰਦਰ ਬੜਕ ਪੈਦਾ ਕਰੇ